ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਜਿਮਣੀ ਚੌਣਾ ਦੇ ਵਿੱਚ ਜਿੱਥੇ ਕਾਂਟੇ ਦੀ ਟੱਕਰ ਸਿਮਰਜੀਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਰੈਲੀ ਜਿੱਥੇ ਅਰਵਿੰਦ ਕੇਜਰੀਵਾਲ ਜੀ ਪਹੁੰਚ ਰਹੇ ਨੇ ਉੱਥੇ ਹੀ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਦੀ ਰੈਲੀ ਪਹੁੰਚ ਰਹੀ ਹੈ ਸੋ ਤਸਵੀਰਾਂ ਤੁਹਾਨੂੰ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਰੈਲੀ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਸਿਮਰਜੀਤ ਸਿੰਘ ਮਾਨ ਨਾਲ ਉਹਨਾਂ ਦੀ ਚੌਣ ਰੈਲੀ ਦੀ ਮੌਨ ਮੇਨ ਫੈਸਟੀਵਲ ਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਨੇ ਮਾਨ ਸਾਹਿਬ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਪਤੇ ਤੁਹਾਡੀ ਗੱਲ ਬਾਤ ਕਰਾਂਗਾ ਜਿੰਦਾਬਾਦ ਮਾਨ ਸਾਹਿਬ ਵਾਇਗੁਰੂ ਜੀ ਦਾ ਦੇਖੋ ਇਹ ਆਮ ਪਾਰਟੀ ਦੇ ਬੰਦੇ ਖੜੇ ਆ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਮੋਟ ਉੱਚੀ ਰੱਖੋ ਤੇ ਡੋੜੇ ਤਖੜੇ ਰੱਖੋ ਇਹ ਜਵਾਬ ਹੀ ਨਹੀਂ ਦਿੰਦੇ ਯਾਰ ਤੇ ਫਿਰ ਕੀ ਕਰ ਦੇਣਗੇ ਤੁਸੀਂ ਜਨਰਲਸ ਕੋ ਤੁਹਾਨੂੰ ਜ਼ਿਆਦਾ ਪਤਾ ਹੈ ਉਹ ਸਾਡੇ ਨਾਲ ਸਿਮਰਨ ਸਿੰਘ ਮਾਨ ਜੋ ਜਿੰਨਾ ਦਾ ਕਹਿਣਾ ਸੋ ਮੋਟ ਖੜੀ ਤੇ ਮੋਟ ਖੜੀ ਹੀ ਰੱਖਣੀ ਹੈ ਸੋ ਸਿਮਰਨ ਸਿੰਘ ਮਾਨ ਦਾ ਭਰਮਾ ਹੰਗਾਰਾ ਰੈਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦਾ ਇਕੱਠ तो ਇਹ ਤਸਵੀਰਾਂ ਲਾਈਵ ਤਸਵੀਰਾਂ आप ਜੀ ਨੂੰ ਦਿਖਾ ਰਹੇ ਆਂ ਪੰਜਾਬ ਟੀਵੀ ਖਬਰ ਚੈਨਲ ਦੇ ਉੱਪਰ ਮੋਤਾ ਪੰਜਵਰੇ ਵਿੱਚ ਪੰਜਵਰੇ ਤੋਂ ਅੱਜ ਸੁਤਲਵਾਂ ਹੁੰਦੇ ਨੇ ਹੋਰ ਹਾਂਜੀ ਬਾਜ਼ਾਤੀ ਜਿੱਤ ਪੱਕੀ ਆ ਇਸ ਵਾਰ ਇਸ ਤਰ੍ਹਾਂ ਪਰਮਾਂਗਰ ਮਿਲ ਰਿਹਾ ਰਿਸਪੋns ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਇੱਕ ਸੰਗਰੂਰ ਦੀ ਵਾਵਾ ਹੋਣੀ ਹੈ ਜੇ ਮਾਨ ਸਾਹਿਬ ਜਿੱਤਦੇ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਸੰਗਰੂਰ ਵੀ ਸੱਚ ਨਾਲ ਖੜਦਾ ਆ ਜੋ ਇਹ ਸਨ ਸਿਮਲਰ ਸੀ ਮਾਨ ਦੇ ਪਰਿਵਾਰ ਦੇ ਵਿੱਚੋਂ ਜੋ ਤੁਸੀਂ ਦੇਖ ਸਕਦੇ ਹੋ ਰੈਲੀ ਹਾਂਜੀ ਵੀਰ ਜੀ ਕੀ ਕਹੋਗੇ ਜੀ ਪਰਮਾਂਗਰ ਮਿਲ ਰਿਹਾ ਤੁਹਾਨੂੰ ਪੂਰਾ ਜੀ ਪੂਰਾ ਮਿਲ ਰਿਹਾ ਜੀ ਜਿੱਤ ਪੱਕੀ ਆ ਬਾਈ ਹਰ ਕੀ ਕਹੋਂਦੇ ਪੈਸਗੀ ਫੈਕਰੀ ਦੇ ਫੈਸਲਾ ਕਰ ਲਿਆ ਇਸੀ ਹਰਬੱਧਰਾ ਦੇਖ ਲਿਆ ਦੇਖੇ ਸਾਡੇ ਹੱਕਾਂ ਦੀ ਰਾਖੀ ਕਰਨ ਵਾਲਾ ਇੱਕੋ ਇੱਕ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਦੇਖ ਲਿਆ ਹੁਣ ਜਿੰਨਾ ਕੁ ਉਹਨਾਂ ਨੇ ਕਰਨਾ ਸੀ ਇੱਕ ਵੀ ਵਾਦਾ ਪੂਰਾ ਨਹੀਂ ਹੋਇਆ ਨਾ ਤੇ ਫੇਲ ਆ ਸਰਕਾਰ ਅੱਜ ਕੀ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਹਾਂਜੀ ਸੋ ਇਹ ਸਨ ਸੋ ਇਹਨਾਂ ਦੀਆਂ ਭਰਾਮਾਂ ਦੀਆਂ जो ਜਜਵਾਤ ਇਹਨਾਂ ਦੀਆਂ ਬਾਤਾਂ ਸੋ ਕੀ ਕਹੋਗੇ ਪ੍ਰਧਾਨ ਜੀ ਜੋ ਕੀ ਕਹਿਣਾ ਚਾਹੋਗੇ ਜੀ ਪੱਕੀ ਆ ਜਿੱਤ ਪੱਕੀ ਆ ਮਾਨ ਸਾਹਿਬ ਦੀ ਬਾਕੀ ਤੁਸੀਂ ਆਪ ਦੇਖ ਰਹੇ ਹੋ ਹਾਂ ਜਿੱਤ ਪੱਕੀ ਆ ਜੋ ਸੋ ਜੋ ਰੈਲੀ ਤੁਸੀਂ ਦੇਖ ਰਹੇ ਹੋ ਰੈਲੀ ਦੇ ਵਿੱਚ ਇਹ ਤਸਵੀਰਾਂ ਲਾਈਵ ਤਸਵੀਰਾਂ ਆਪ ਜੀ ਨੂੰ ਸੰਗਰੂਰ ਚਿਮਨੀ ਜੋਂ ਨਾਲ ਤੋਂ ਦਿਖਾ ਰਹੇ ਆ ਸੋ ਹਾਂਜੀ ਬਾਬਾ ਜੀ ਸੋ ਤੁਹਾਡੀ ਗੱਲਬਾਤ मेरे दीप ਬੀਬੀ सोच ਨਾਲ ਦੀਪ ਸਿੱਧੂ ਜੀ ਮਾਤਾ ਜੀ ਦੇ ਬੀਬੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤਾਂ ਆਪਣੇ ਆਪ ਇਹਨਾਂ ਨੇ ਸਾਰੇ ਕਪੜੀ ਕਰ ਲੈਣੇ ਨੇ। ਤਾਂ ਇਹ ਤੋਂ ਬਾਅਦ ਤਾਬਾ ਇਹਨਾਂ ਸਾਡੇ ਨਾਲ ਦੀਪ ਦੀਪ ਸਿੱਧੂ ਦੇ ਮਾਤਾ ਜੀ ਜੋ ਇਹਨਾਂ ਨੇ ਆਪਣੇ ਜज्ਬਾਤ ਆਪਣੇ ਜੋ ਸਿਮਰਨਜੀਤ ਸਿੰਘ ਦੇ ਹੱਥ ਦੇ ਵਿੱਚ ਖੜੇ ਨੇ ਸੋ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਜੀ ਦੀ ਰੈਲੀ ਦੇ ਵਿੱਚ ਸਮਰਥਨ ਲੋਕਾਂ ਦਾ ਇਕੱਠ ਸੰਗਤਾਂ ਦਾ ਇਕੱਠ ਨੌਜਵਾਨਾਂ ਦਾ ਇਕੱਠ ਸੋ ਜੋਸ਼ ਨਾਲ ਭਰੇ ਹੋਏ ਸਿਮਰਨਜੀਤ ਸਿੰਘ ਮਾਨ ਜੀ ਦੇ ਰੈਲੀ ਦੇ ਵਿੱਚ ਸ਼ਾਮਲ ਨੇ ਸੋ ਇਹ ਨੌਜਵਾਨ ਵੀਰ ਨੌਜਵਾਨ ਵੀਰਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਸੋ ਜੋ ਰੈਲੀ ਦੇ ਵਿੱਚ ਮੌਜੂਦ ਨੇ ਤੁਹਾਨੂੰ ਅੱਗੇ ਵੀ ਤਸਵੀਰਾਂ ਦਿਖਾਵਾਂਗੇ ਸਾਡੀ ਦੇ ਕੀ ਕਹੂੰਗੇ ਇਹ ਸਾਡੇ ਸੱਚੇ ਬੰਦੇ ਨੇ ਜੀ ਸ਼ੁਰੂ ਤੋਂ ਮਤਲਬ ਸੱਚ ਦੇ ਉੱਤੇ ਚਲੇ ਹੋਏ ਨੇ ਤੇ ਸੱਚ ਦੇ ਨਾਲੇ ਅਸੀਂ ਖੜਨਾ ਜੀ ਤੇ ਸਾਡੇ ਇੰਨੀਆਂ ਮੱਤਾਂ ਹੋ ਜਵਾਨ ਮੁੰਡੇ ਮਾਰੇਗੇ ਤਿੰਨ ਤੇ ਅਸੀਂ ਕਹਿੰਦੇ ਆ ਵੀ ਸਾਡੇ ਇੱਕ ਇਨਸਾਫ ਚਾਹੀਦਾ ਸਾਨੂੰ ਦਿੱਲੀ ਤੋਂ ਤੇ ਉਹੀ जाके ਕੇ चले ਚਲੇ ਜਾਣਗੇ ਸਾਨੂੰ ਇਨਸਾਫ ਤਾਂ ਦੇਣਗੇ ਜਾ ਕੇ ਸਾਰੇ ਦੁਨੀਆਂ ਨੂੰ ਇਨਸਾਫ ਦੇਣਗੇ ਜੀ ਪੰਜਾਬ ਦੇ ਅੰਦਰ ਬਹੁਤ ਵਧੀਆ ਇਨਸਾਫੀ ਆਜੂ ਸਿੱਖਾਂ ਦੇ ਵਿੱਚ ਵੀ ਸਾਰੇ ਧਰਮਾਂ ਦੇ ਵਿੱਚ ਜੀ ਜੀ ਵਾਹਿਗੁਰੂ ਜੀ ਕੀ ਫਤਿਹ ਸੋ सिंह ਚੰ ਸਾਡੇ ਨਾਲ ਸਿਮਰਨਜੀਤ ਸਿੰਘ ਦੇ ਮਾਨ ਜੀ ਦੇ ਹੱਕ ਦੇ ਵਿੱਚ ਲੱਖਾਂ ਦਾ ਅੱਖਾਂ ਦਾ ਨੌਜਵਾਨ ਵੀਰ ਤੁਸੀਂ ਦੇਖ ਸਕਦੇ ਹੋ ਸੋ ਜਿੱਥੇ ਸਿਮਰਨਜੀਤ ਸਿੰਘ ਜੀ ਦੇ ਮਾਨ ਦੇ ਹੱਕ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਧੰਨਵਾਦ ਜੀ